ਕਾਕਾ ਜਸਪੀ ਸਿੰਘ ਨਿਕਲੋਾਰੇ ਬਹੁਤ ਨਾਲ ਜਿੱਤੋ ਬਣਾਓ ਕਾਕਾ ਜਸਪੀ ਸਿੰਘ ਨਿਕਲੋ ਜਨਾਰਚਿੰ ਆਟੋ ਰਿਕਸ਼ਾ ਕਾਕਾ ਜਸਪੀ ਸਿੰਘ ਰਿਕਸ਼ਾ ਜੀ ਬੇਰੋਜ਼ਗਾਰੀ ਹੱਤ ਨਾਲ ਜ਼ਿਆਦਾ ਹੈ ਹਾਂ ਜੀ ਬੇਰੋਜ਼ਗਾਰੀ ਹੱਤ ਨਾਲ ਜ਼ਿਆਦਾ ਹੈ ਭਾਜੀ ਪੜੇ ਲਿਖੇ ਮੁੰਡੇ ਨਸ਼ਿਆਂ 'ਚ ਪਏ ਹੋਏ ਨੇ ਕੋਈ ਰੋਜ਼ਗਾਰ ਨਹੀਂ ਹੈਗਾ बार ਸੜਕਾਂ ਜਿਹੜੀ ਸੜਕਾਂ ਬੜੀਆਂ ਹੋਣੀਆਂ ਉਹਨਾਂ ਨੂੰ ਕੋਈ ਤੋੜ ਕੇ ਦੁਬਾਰਾ ਬਣਾਈ ਜਾਂਦੇ। ਉਹਨਾਂ ਨੇ ਸਟਕਾਂ ਨੇ ਰੋਟੀ ਨਹੀਂ ਦੇ ਦੇਣੀ। ਦੇਖੋ ਰੋਟੀ ਸਾਨੂੰ ਆਪਣੀ ਮੇਰੇ ਨਾਲ ਨਹੀਂ ਸਾਹਿਬ ਮਿਹਨਤ ਕਰਨ ਤੋਂ ਉਹ ਪੰਜਾਬੀ ਨਹੀਂ ਪਿੱਛੇ ਹਟਦਾ ਪਰ ਉਹਨੂੰ ਮਿਹਨਤ ਕਰਨ ਲਈ ਕੋਈ ਜਗ੍ਹਾ ਤਾਂ ਹੋਵੇ, ਰੋਜ਼ਗਾਰ ਤਾਂ ਹੋਵੇ। ਰੋਜ਼ਗਾਰ ਮਿਲਦਾ ਨਹੀਂ। ਪ੍ਰਾਈਵੇਟ ਅਧਾਰਿਆਂ ਨੂੰ ਦੇਈ ਜਾਂਦੇ ਤੁਸੀਂ ਜੀ ਹਰੇਕ ਪ੍ਰਾਈਵੇਟ ਠੇਕੇਦਾਰ ਬੈਠਾ ਆਪਣੀ ਕਮਾਈਆਂ ਖਾ ਰਿਹਾ ਹੈ। ਜਿਹੜਾ ਡੀਸੀ ਰੇਟ ਹੈ ਜੀ ਡੀਸੀ ਰੇਟ ਤੋਂ ਵੀ ਥੱਲੇ ਦਿਹਾੜੀ ਮਿਲਦੀ ਅੱਜ ਮੁੰਡਾ ਨੌਜਵਾਨ ਜਿਹੜਾ ਵੀ ਕੋਈ ਉਹਦੀ ਸੁਣਵਾਈ ਨਹੀਂ ਹੈਗੀ ਪੈਸਾ ਖਾ ਜਾਂਦੇ ਨੇ ਜੇ ਠੇਕੇਦਾਰ ਦੇ ਕੋਲ ਜਾਓ ਜਾਂ ਕਿਸੇ ਕੋਲ ਜਾਓ ਵੀ ਹਾਂਜੀ ਸਰਕਾਰਾਂ ਦਾ ਹਾਲ ਇਹ ਮੰਦਾ ਹਾਲ ਹੈ ਬਾਜੀ ਰੋਣਾ ਬਣਾਈ ਜਾਓ ਕੰਕਰੀਟ ਵੀ ਖਾ ਰਹੇ ਨੇ ਰੇਤਾ ਵੀ ਖਾ ਰਹੇ ਆ ਬਜਰੀ ਵੀ ਖਾ ਰਹੇ ਨੇ ਸਾਡੇ ਹਿੱਸੇ ਦੀ ਰੋਟੀ ਵੀ ਇਹੀ ਖਾ ਰਹੇ ਨੇ ਅਸੀਂ ਤਾਂ ਸਿਰਫ ਇਹ ਕਹਿ ਲੋ ਵੀ ਨਾ ਸਾਹ ਚੱਲ ਰਹੇ ਨੇ ਅੰਦਰ ਅਸੀਂ ਚੋਂਕਾਂ ਚ ਜਿਮੜੀਆਂ ਹੋਈਆਂ ਦੋ ਚੋਂਕਾਂ ਚ ਜਿਮੜੀਆਂ ਸਾਨੂੰ ਕਦੀ ਅਕਾਲੀ ਆ ਜੰਦੇ ਕਦੀ ਕਾਂਗਰਸੀ ਆ ਜੰਦੇ ਆ ਦੋ ਚੋਂਕਾਂ ਚ ਜਿਮੜੀਆਂ ਇੱਕ ਤਾਰ ਦੇ ਦੂਜੀ ਜਿਮੜ ਜਾਂਦੀ ਹੈ ਸਰੀਰ ਨੂੰ ਬਸ ਇਹ ਹਾਲ ਐਨਐਨਐਸ ਰੂਪਾਂ ਦੇ ਉਹ ਹੋ ਗਏ ਐਨਾ ਕੁਝ ਹੋ ਗਿਆ ਕਿਸੇ ਦੀ ਜ਼ਮੀਰ ਜਾਗ ਗਈ ਹੈ ਆਹ ਲੇਟੈਸਟ ਹੀ ਹੈ ਤੁਹਾਡੇ ਸਾਹਮਣੇ ਦਿੱਲੀ ਅੱਡਾ ਤਕੜਾ ਕਾਂਡ ਹੋਇਆ ਅਮਰਤਾਰੀ ਕੋਡ ਨੇ ਜਿਹੜੇ ਉਹਦੀ ਆਵਾਜ਼ ਉਠਾਣ ਗਏ ਨੇ ਉਲਟੇ ਉਹਨਾਂ ਤੇ ਪਰਚੇ ਹੋ ਵੀ ਕੀ ਇਹ ਲੋਕਾਂ ਅੰਦਰੋਂ ਸਭ ਦੁਖੀ ਨੇ ਜੀ ਬਸ ਇਹ ਹੈ ਵੀ ਕਿਸੇ ਨੂੰ ਹੁੰਗਾਰਾ ਦੇਣ ਵਾਲਾ ਕੋਈ ਬੰਦਾ ਨਹੀਂ ਹੈਗਾ ਨਾਲ ਹੁੰਗਾਰਾ ਦੇਵੇ ਤੁਰੇ ਅੱਗੇ ਪਿੱਛੇ ਦੀ سپورਟ ਵੀ ਜ਼ਰੂਰੀ ਚਾਹੀਦੀ ਹੈ ਬਿਲਕੁਲ ਕੱਲੇ ਇੱਕ ਬੰਦੇ ਨਾਲ ਨਹੀਂ ਸਮਾਜ ਬਦਲਦਾ ਜੀ ਹਾਂ ਬਿਲਕੁਲ ਜੀ ਬਿਲਕੁਲ ਭਗਤ ਸਿੰਘ ਇਹ ਕਹਿ ਕੇ ਗਏ ਸੀ ਵੀ ਮੇਰੇ ਕੱਲੇ ਨਾਲ ਨਹੀਂ ਕੁਝ ਹੋਣਾ ਬੰਦੇ ਨਾਲ ਤੁਰोगे ਤੇ ਕੁਝ ਹੋ ਜਾਏਗਾ ਗੱਲਾਂ ਦਾਵੇ ਤਾਂ ਗੱਲਾਂ ਤਾਂ ਵੱਡੇ ਵੱਡੇ ਕਰਦੇ ਨੇ ਭਾਜੀ ਦਾਵੇ ਤਾਂ ਸਾਰੇ ਕਰਦੇ ਨੇ ਭਗਤ ਸਿੰਘ ਵਾਲੀ ਡਾਲਜੀ ਤੇ ਚਲਦੇ ਨੇ ਪਰ ਡਾਲਜੀ ਤੇ ਚਲਦੇ ਨਹੀਂ ਉਹਨਾਂ ਦੇ ਉਸ ਡਾਲਜੀ ਤੇ ਕੋਈ ਨਹੀਂ ਚਲਦਾ ਭਾਜੀ ਹਾਂ ਜੀ ਉਸ ਡਾਲਜੀ ਕੋਈ ਨਹੀਂ ਕੱਲੇ ਆਪਾਂ ਇੱਕ ਪਥੈੜ ਤੋਂ ਭਗਤ ਸਿੰਘ ਵਾਲੀ ਪੱਗ ਬੰਨ ਲੀਏ ਬਿਲਕੁਲ ਨਹੀਂ ਭਗਤ ਸਿੰਘ ਬਿਲਕੁਲ ਬਿਲਕੁਲ ਬਿਲਕੁਲ ਜੀ ਅੰਦਰੋਂ ਜਜ਼ਬਾ ਹੋਣਾ ਚਾਹੀਦਾ ਉਹ ਚੀਜ਼ ਬਣਨ ਦਾ ਚੀਜ਼ ਕਰਨ ਦਾ ਕੀ ਲੱਗਦਾ ਆਪਾਂ ਨੂੰ ਫਿਰ ਪੰਜਾਬ ਦਾ ਕਿਵੇਂ ਵਿਕਾਸ ਹੋਊਗਾ ਆਪਣਾ ਕਿਸ ਤਰ੍ਹਾਂ ਵਿਕਾਸ ਦਿਲ ਮੰਨਦਾ ਅੱਛੇ ਅੱਛੇ ਇਨਸਾਨ ਬੈਠੇ ਨੇ ਬੜੇ ਅੱਛੇ ਅੱਛੇ ਲੋਕ ਬੈਠੇ ਨੇ ਜਿਹੜੇ ਕੰਮ ਕਰਦੇ ਨੇ ਜਨਤਾ ਨਾਲ ਤੁਰਦੇ ਨੇ ਅਸੀਂ ਉਹਨਾਂ ਨੂੰ ਸਪੋਰਟ ਹੀ ਨਹੀਂ ਕਰਦੇ ਕਿਉਂ ਨਹੀਂ ਕਰਦੇ ਡਰ ਹੈ ਜੀ ਪਿਛੋ जी ਪਿਛੋ ਖਾਨਦਾਨ ਅਕਾਲੀਆਂ ਦਾ ਤੁਰੇ ਅਜੀ ਅਸੀਂ ਅਕਾਲੀਆਂ ਨੂੰ ਵੋਟ ਪਾਣੀ ਹੈ ਅੱਜ ਕਾਂਗਰਸੀਆਂ ਦਾ ਤੁਰੇ ਅਜੀ ਕਾਂਗਰਸੀਆਂ ਨੂੰ ਵੋਟ ਪਾਣੀ ਹੈ ਉਹ ਚੀਜ਼ ਨੂੰ ਛੱਡ ਦਿਓ ਇਸ ਵਾਰ ਚਾਚੇ ਮਾਮੇ ਤਾਏ ਸਭ ਛੱਡ ਦਿਓ ਇਸ ਵਾਰ ਆਪਣੇ ਜ਼ਮੀਰ ਨੂੰ ਜਗਾਓ ਸਾਨੂੰ ਲੋਕਾਂ ਦਾ ਬੜਾ ਵਧੀਆ ਰਿਸਪਾਂਸ ਮਿਲ ਰਿਹਾ ਹੈ ਲੋਕ ਰਵੈਤੀ ਪਾਰਟੀਆਂ ਤੋਂ ਅੱਕੇ ਹੋਏ ਨੇ ਅਤੇ ਲੋਕ 20 ਤਰੀਕ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ 20 ਤਰੀਕ ਆਵੇ ਤੇ ਅਸੀਂ ਇਹਨਾਂ ਨੂੰ ਜਵਾਬ ਦਈਏ ਇਹਨਾਂ ਦੇ ਕੰਮਾਂ ਦਾ ਇਹਨਾਂ ਨੇ जो ਇਹਨਾਂ ਨੇ ਵਾਅਦੇ ਕੀਤੇ ਸੀ ਜੋ ਇਹਨਾਂ ਨੇ ਪੂਰੇ ਨਹੀਂ ਕੀਤੇ ਸੋ ਲੋਕ ਤਰਸਣਗੇ 20 ਤਰੀਕ ਨੂੰ ਜਵਾਬ ਦੇਣਗੇ ਨਾ ਨਹੀਂ ਕਲਾਂ ਦਾ ਵਿਕਾਸਤ ਕਾਰਬਾਰੇ ਤਾਂ ਤੁਸੀਂ ਵੀ ਭਲੀ ਭਾਨ ਤੋਂ ਤੁਸੀਂ ਜਾਣਦੇ ਹੋ ਤੁਸੀਂ ਵੀ ਡੇਲੀ ਜਨਤਾ ਚ ਵਿਚਰਦੇ ਹੋਵੋਗੇ ਮੈਨੂੰ ਉਮੀਦ ਹੈ ਸੋ ਤੁਸੀਂ ਦੇਖ ਹੀ ਰਹੇ ਝੂਠ बोल के वादे करके कि ਘਰ ਘਰ ਨੌਕਰੀ 2500 ਬੇਰੋਜ਼ਗਾਰਾਂ ਨੂੰ ਪੈਨਸ਼ਨ ਹੋਰ ਕਾਫੀ ਵਾਅਦੇ ਕੀਤੇ ਇੱਕ ਵੀ ਵਾਅਦੇ ਤੇ ਖਰੇ ਨਹੀਂ ਉਤਰੇ 4 ਮਹੀਨੇ ਚ ਇਹ ਕਹਿੰਦੇ ਸੀ ਅਸੀਂ ਨਸ਼ਾ ਬੰਦ ਕਰ ਦਾਂਗੇ ਇਹ डोर ਦੀ बंद नहीं कर सके ਕਰ ਸਕੇ ਇਹ ਨਸ਼ਾ ਕੀ ਬੰਦ ਕਰਨਗੇ ਮੇਰੇ ਵੀਰੋ ਸੋ ਮੇਰੀ ਯੂਥ ਨੂੰ ਇਹ ਬੇਨਤੀ ਹੈ ਇਹ ਤੁਹਾਡੇ ਕੋਲੇ 골ਡਨ ਚਾਂਸ ਹੈ ਪੂਰਾ ਮੌਕਾ ਇਹਨਾਂ ਨੂੰ ਜਵਾਬ ਦੇਣ ਦਾ ਜੋ ਇਹਨਾਂ ਨੇ ਪਿਛਲੇ 5 ਸਾਲਾਂ ਵਿੱਚ ਇਸ ਹਲਕੇ ਇਹ ਜੀ ਨੂੰ ਇਹਨਾਂ ਕੇ ਜਵਾਬ ਦੋ ਇਹਨਾਂ ਜੋ ਇਹਨਾਂ ਨੇ ਬਕਸਲੂਕੀਆਂ ਕੀਤੀਆਂ ਨੇ ਆਪਣੇ ਨਾਲ ਸੋ ਐਨਾ ਹੀ ਕਹਿਣਾ ਚਾਹੁੰਦਾ ਹਾਂ ਮੈਂ ਬੇਨਤੀ ਕਰ ਦਿੰਦਾ ਜੀ ਉਸ ਦੀ ਤੁਸੀਂ ਤੁਹਾਡਾ ਇਹੀ ਹਾਲ ਲੈਣਾ ਕਲੀ ਸਾਲ ਨਹੀਂ ਹੋਇਆ ਉਹਨਾਂ ਨੂੰ ਡਿਲੀਗੇਟ ਤੇ ਸੀਲਧਾਰ ਹੈ ਹੂੰ ਨਾਲ ਵਾਲੇ ਖੜੇ ਨੇ ਭਾਬੀ ਜੇ ਨਾਲ ਦੇ ਹਸਬੰਦ ਤੇ ਸੀਲਧਾਰ ਹੈ ਅੱਛਾ 30 ਸਾਲਾਂ ਚ ਨਹੀਂ ਹੋਣੀ ਤੇ ਹੋਰ ਵੀ ਦੇਖਿਆ ਸੀ ਕਾਫੀ ਜਾ ਇੰਨਾ ਵਕਤ ਕੀ ਕਹੂੰਗਾ ਜੋ ਅੱਜ ਪਤਾ ਹੀ ਨਹੀਂ ਜੈ 27 ਸਾਲ ਹੋਇਆ ਜੂ ਰਿਆ ਆ ਇਹਨੂੰ ਉਸ ਤੋਂ ਪਹਿਲਾਂ ਸਾਨੂੰ ਕੋਈ ਪਤਾ ਨਹੀਂ ਕਿਹਾ ਹੈ ਕਹਿੰਨ 20 ਵਾਰੀ ਨਾ ਪਗੇ ਸੀ ਇੱਕ ਵਾਰੀ ਦੁਆਰਾ ਆਏ ਸਾਰੀਆਂ ਹੀ ਆਲੇ ਹੁਣ ਪਾਰਟੀ ਜਿਹੜੀ ਖੜੇ ਆ ਉਹ ਵੀ ਆਲੇ ਆ ਗਿਆ ਜਿਹੜਾ ਗੁਪਤਾ ਹੀ ਹੈ ਉਹ ਘਰ ਕਿੰਨੀ ਵਾਰੀ ਜਾਇਆ ਕੋਈ ਸੁਣਵਾਈ ਨਹੀਂ ਹੁੰਦੀ ਸਾਡੇ ਉਹ ਵੀ ਅਖਬਾਰ ਵਾਲਿਆਂ ਨੇ ਕਿ ਦੇਨੀ ਭਾਸਪ ਅਖਬਾਰ ਵੀ ਕਰਦਾ ਹੈ ਪਹਿਲੀ ਫਰਵਰੀ ਦੇ ਅਖਬਾਰ ਜਾਂ ਪਹਿਲੀ ਦੋ ਦੇਨੀ ਭਾਸ ਕਰਵਾ ਲੈਣੇ ਪੂਰਾ ਕਾਲਮ ਦਿੱਤਾ ਹੋਇਆ ਸੋ ਤੁਸੀਂ ਪਾਰਟੀ ਵਾਲੇ ਤੁਹਾਨੂੰ ਪਤਾ ਦੱਸ ਸੋਸ਼ਲ ਹੁੰਦਾ ਪਾਰਟੀ ਨਹੀਂ ਚਲ ਰਹੀ ਤਾਂ ਇਹ ਸਾਰੇ ਨਾ ਲਿਖੇ ਹੋਏ ਆਜ਼ਾਦ ਫੜੇ ਤੁਹਾਡੇ ਨੂੰ ਕਾਂਗਰਸ ਦੀ ਸਰਕਾਰ ਸੀ ਕਾਂਗਰਸ ਨੇ ਕਰਵਾਉਣਾ ਨਹੀਂ ਕਾਕਾ ਤੁਸੀਂ ਨਿਕਲੋ ਸਾਰੇ ਬਾਹਰ ਮੋਟ ਕਾਕਾ ਤੁਸੀਂ ਜਿਹਨਾਂ ਦੇ ਪਿਤਾ ਜੀ ਸਰਦਾਰ ਗੁਰਿੰਦਰ ਸਿੰਘ ਦੇ ਤਿੰਨ ਵਾਰ ਮਤਰੀ ਰਹੇ ਸਮਾਜ ਜੀ ਗੱਲ ਤੁਸੀਂ ਵੀ ਪਾਉਂਗੇ ਬੋਟੀ ਜੀ ਪੜ ਕੇ ਅੱਛਾ ਜੀ ਤੁਸੀਂ ਤੁਸੀਂ ਸੋਚਦੇ ਹੋ ਜੀ ਅੱਜ ਤੇ ਸੋਚਾਂਗੇ ਵੇਖੋ ਜੇ ਬਾਬਾ ਜੀ ਚੰਗਾ ਹੋਏਗਾ ਉਹਨੂੰ ਵੋਟ ਪਾਵਾਂਗੇ ਜ਼ਰੂਰ ਤੇ ਹੋਏ ਹੈ ਸਰਦਾਰ ਗੋਡੂ ਸਿੰਘ ਨਾਮਾ ਅੱਛਾ ਆਜ਼ਾਦ ਉਮੀਦਵਾਰ ਇਹ ਪੰਜਾਬ ਦੇ ਤਿੰਨ ਤਬਾ ਮਨਿਸਟਰ ਰਹੇ ਪਹਿਲਾ ਔਰ ਆਖਰੀ ਮਨਿਸਟਰ ਐਮ ਐਲ اے ਜਿਹਨੇ ਨੇ ਕੀ ਕੀਤਾ ਸਮਾਜ ਲਈ ਇਹਨੂੰ ਅੱਜ ਕੋਈ 500 ਰੁਪਏ ਦਾ ਬੱਖਾ ਮੰਦਰ ਚਲਵਾਉਣ ਨਾ ਪੂਰੇ ਡੱਬੇ ਦੇ ਨਾਲ ਤੁਲਨਾ ਕਰਿਓ ਵੀ ਕੀ ਐਸਾ ਕੋਈ ਹੋਰ ਉਮੀਦਵਾਰ ਹੈ ਐਬਿਨੇਟ ਮੈਂਸਟਰ भी ਰਹੇ ਨੇ ਐਮ ਐਲ اے ਵੀ ਰਹੇ ਨੇ ਚੰਲੀ 200 ਰੁਪਏ ਚੰਲੀ ਲੈਂਦੇ ਸੀ ਆਪਣੇ ਸਰਕਾਰੀ प्लीज ਚ ਸੋ ਪਲੀਜ਼ ਇਹ करो ਕੈਂਡੀਡੇਟ ਦਾ ਕਰੋ ਸਪੋਰਟ ਬਤਵਾਰ ਪਾਰਟੀ ਸਿੰਬਲ ਨਾਲ ਦੇਖੀ ਆਪਾਂ ਕੈਂਡੀਡੇਟ ਦੇਖੀਰ ਬੈਕਗਰਾਉਂਡ ਉਹਦੇ ਵਿਜ਼ਨ ਕੀ ਨੇ ਕਿ ਤਾਂ ਇਹੀ ਅਪੀਲ ਹੈ ਕਿ ਆਪਣੇ ਪਟਿਆਲਾ ਵਿਧਾਇਤੀ ਨੂੰ ਇਸ ਵਾਰ ਸਰਦਾਰ ਜਸਦੀਪ ਸਿੰਘ ਜੀ ਨਿੱਕੂ ਵਰਗੇ ਬਹੁਤ ਹੀ ਇਮਾਨਦਾਰ ਸ਼ਖਸੀਅਤ ਜਿਨ੍ਹਾਂ ਦੇ ਪਰਿਵਾਰ ਵੱਲੋਂ ਵੀ ਅਤੇ ਜਿਨ੍ਹਾਂ ਦੇ ਪਿਤਾ ਜੀ ਸਵਰਗੀ ਸਮਾਜ ਪ੍ਰਤੀ जो ਯੋਗਦਾਨ ਜੋ ਕੰਮ ਨੇ ਉਹ ਅੱਜ ਵੀ ਲੋਕਾਂ ਵੱਲੋਂ ਯਾਦ ਕੀਤੇ ਜਾਂਦੇ ਨੇ ਅਤੇ ਉਹਨਾਂ ਦਾ ਨਾਮ ਇਮਾਨਦਾਰੀ ਦੀ ਲਿਸਟ ਵਿੱਚ ਵੀ ਦਰਜ ਹੈ ਉਹਨਾਂ ਨੂੰ 1977 ਬੀਬੀਸੀ ਲੰਡਨ ਵੱਲੋਂ ਵੀ ਇਮਾਨਦਾਰੀ ਦੇ ਕਿਤਾਬ ਨਾਲ ਸਨਮਾਨਿਆ ਗਿਆ ਸੀ ਉਹਨਾਂ ਨੂੰ ਜਿਤਾਉਣ ਲਈ ਪੂਰੀ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਤੇ ਵੋਟਰਾਂ ਨੂੰ ਵੀ ਅਪੀਲ ਕਰਦਾ ਕਿ ਉਹ ਸਹਿਯੋਗ ਦੇਣ ਅਤੇ 20 ਤਰੀਕ ਨੂੰ ਔਟੋ ਰਿਕਸ਼ੇ ਤੇ ਮਿਕੂ ਨੂੰ ਪਾਰੇ ਬਹਾਮਟਾਲ ਜਿੱਤ ਦੇਣਾ ਕਾਕਾ ਜਸਦੀਪ ਸਿੰਘ ਨਿੱਕੂ ਜਨਾਰ ਸਿੰਘ ਆਟੋ ਰਿਕਸ਼ਾ ਜੀ ਦਸਤਿਕਾ ਜੀ ਚੌਂ ਨਿਸ਼ਾਨ ਆਟੋ ਰਿਕਸ਼ਾ ਆਟੋ ਰਿਕਸ਼ਾ ਕਿਹੜੇ ਘਰ ਆਪਣੇ ਪਟਿਆਲਾ ਦਿਹਾਤੀ ਤੋਂ ਖੜੇ ਰੇ ਜੀ ਆਜ਼ਾਦ ਉਮੀਦਵਾਰ ਜਿਨ੍ਹਾਂ ਦਾ ਚੌਕ ਨਿਸ਼ਾਨ जी आटो ਆਟੋ ਰਿਕਸ਼ਾ ਆਟੋ ਰਿਕਸ਼ਾ ਨੂੰ ਮੋਟ ਪਾ ਕੇ ਕਾਮਯਾਬ ਕਰੋ ਜੀ ਕਾਕਾ ਜਸਦੀਪ ਸਿੰਘ ਲਿੱਖੂ ਇੱਕ ਕਮਾਂਡਾਰ ਪੜੇ ਲਿਖੇ ਦੇ ਸੂਜਮਾਨ ਉਮੀਦਵਾਰ ਨੇ ਜੀ ਆਜ਼ਾਦ ਉਮੀਦਵਾਰ ਕਾਕਾ ਜਸਦੀਪ ਸਿੰਘ ਲਿੱਖੂ ਜਿਨ੍ਹਾਂ ਦਾ ਚੌਕ ਨਿਸ਼ਾਨ ਹੈ ਜੀ ਆਟੋ ਰਿਕਸ਼ਾ